ਜਦੋਂ ਕੋਲ ਕੋਈ ਨਾ ਰਵੇ ਉਦੋਂ ਕਦਰ ਸਮਝ ਆਉਂਦੀ ਹੈ ਪੁੱਛਦਾ ਈ ਕੌਣ ਆ ਪਿੰਜਰੇ ਦੇ ਕੈਦ ਪੰਛੀਆਂ ਨੂੰ ਯਾ ਤਾਂ ਅਕਸਰ ਉੱਡ ਜਾਣ ਵਾਲਿਆਂ ਦੀ ਆਉਂਦੀ ਹੈ